ai ai ai so de museya randu museya museya aa aa aa si shakalon lagda saaj jha piche ni riha shaitani ch ehde vaake karda firdae mainu das tu chade zamani ਹਾਰੀ ਦਾ ਤਨਜੀਰੋਂ ਆ ਪਿੱਛੇ ਅੱਠ ਬੱਲੀਏ ਆ ਕਬਜ਼ੇ ਵਾਲਿਆਂ ੱਟਕਾਂ ਜੀ ਪਾਉਂਦਾ ਜੱਟ ਬੱਲੀਏ ਆ ਤੇਰੇ ਬਾਦੀਕਾਰ ਇਹਨੂੰ ਜਮ ਗੂਤਦਾ ਝੋਟਾ ਕਹਿੰਦੇ ਨੇ ਪੰਜਤ ਬੇਲੀ ਜੱਟ ਤੇਰੀ ਐਜ ਸੜੇ ਰਾਇ ਫਲਾ ਪੈਂਦੇ ਆ ਜੱਟ ਤੇਰੀ ਐਜ ਸੜੇ ਰਾਇ ਫਲਾ ਪੈਂਦੇ ਕਰੀਏ ਅੱਖੀਆਂ ਦੇ ਨਾ ਪਿਆਰ ਦੇ ਧੋਖੇ ਦਿੰਨੇ ਆ ਯਾਰੀ ਦੇ ਵਿੱਚ ਜਹਾਨ ਤੇ ਇਹ ਐਵਾਰ ਆ ਛੱਟੇ ਡਰਦੇ ਸੂਰ ਜਹਾਨ ਦੀਏ ਉੜ ਕਦੇ ਨਾ ਲੈਂਦੇ ਨੇ ਆ ਪੰਜਤ ਬੇਲੀ ਡੱਟਦੇ ਨਹੀਂ ਅੱਜ ਸਣੇ ਰਾਇ ਫਲਾ ਬੈਦੇ ਹੁ ਫਾਈਨਟ